ਤੁਸੀਂ ਦੇਖ ਸਕਦੇ ਹੋ ਆਮ ਆਦਮੀ ਹਾਂ ਜ ਸਾਰੇ ਜੀ ਜਿਹੜੇ ਨੇ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਪਾਰੀ ਦੇ ਨਾਲ ਕੈਪਟਨ ਜੀ ਨੂੰ ਹਰਾਇਆ ਸੋ ਸਾਡੇ ਨਾਲ ਮੌਜੂਦ ਨੇ ਅ ਅਜੀਤਪਾਲ ਸਿੰਘ ਜੀ ਕੋਲੀ ਪਟਿਆਲਾ ਤੋਂ ਸਰ ਕੀ ਕਹੋਗੇ ਜੋ ਤੁਸੀਂ ਕੈਪਟਨ ਸਾਹਿਬ ਨੂੰ ਮੈਂ ਨਹੀਂ ਹਰਾਇਆ ਕੈਪਟਨ ਸਾਹਿਬ ਨੂੰ ਇਹਦਾ ਪਟਿਆਲਾ ਸ਼ਹਿਰ ਨੇ ਹਰਾਇਆ ਜੀ ਇਹ ਉਹਨਾਂ ਦਾ ਬਹੁਤ ਰਿਣੀ ਹਾਂ ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਵਿਸ਼ਵਾਸ ਜਤਾਇਆ ਮੇਰੇ ਤੇ ਤੇ ਮਾਰਾ ਸੁਖ ਰੱਖੇ ਸਮਤ ਬਖਸ਼ੇ ਉਹਨਾਂ ਦਾ ਪਿਆਰ ਇਸ ਤਰ੍ਹਾਂ ਹੀ ਬਰਕਰਾਰ ਰੱਖਾਂਗਾ ਇਸ ਲਈ ਮੈਂ ਹਮੇਸ਼ਾ ਤਤਪਰ ਰਵਾਂਗਾ ਜੀ ਸੋ ਸਰ ਤੁਸੀਂ ਕੀ ਕਹੋਗੇ ਜੋ ਅੱਜ ਅੰਮ੍ਰਿਤਸਰ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਪਾਰੀ ਹਜੂਮ ਪਾਰੀ ਕੱਟ ਹੋਇਆ ਹੈ ਇਸ ਦੇ ਬਾਰੇ ਤੁਸੀਂ ਅੰਮ੍ਰਿਤਸਰ ਤੁਸੀਂ ਦੇਖੋ ਅੱਜ ਪੂਰੇ ਪੰਜਾਬ ਦੇ ਤੇ ਇਨਕਲਾਬ है, ਇੱਕ ਕ੍ਰਾਂਤੀ ਹੈ ਜਿਹੜੀ ਅੱਜ ਪੰਜਾਬ ਦੇ ਵਿੱਚ ਇੱਕ ਨਵੀਂ ਸੁਭਾ ਲੈ ਕੇ सो ਹੈ ਜੀ ਸੋ ਇਹ ਸਨ सो ਨਾਲ ਅਜੀਤਪਾਲ ਸਿੰਘ ਕੋਲੀ ਸੋ ਸਾਡੇ